ਕੋ ਕੰਮ ਕੰਮ ਬੰਦ ਕਰੋ ਜਿੱਦ ਤੱਕ ਗੱਲ ਨਹੀਂ ਹੁੰਦੀ ਉਦ ਤੱਕ ਕੰਮ ਨਹੀਂ ਕਰਨਾ ਉਹਨਾਂ ਦਾ ਮਸ਼ੀਨ ਬੰਦ ਕਰ ਇਹ ਮਦਾ ਹੀ ਸੀ ਵੀ ਸਭ ਤੋਂ ਵੱਡਾ ਵੀ ਸੇਮ ਜਿਹੜੀ ਵੀ ਰਵੇ ਇਹ ਸਾਡੇ ਪੱਕੀ ਕਰਕੇ ਪਤਾ ਨਹੀਂ ਕਿੱਥੋਂ ਪਾਣੀ ਲਿਆ ਰਹੇ ਕਿੱਥੋਂ ਲਿਆ ਰਹਿਆ ਦੇਖੋ ਤਰਪਾਲ ਪਾਉਂਦੇ ਨਹੀਂ ਆ ਜਿਹਨਾਂ ਪਾਣੀ ਦੀ ਜਿਹੜੀ ਇੱਕ ਫੂਂਡ ਮਹਿਕਮੇ ਦੇ ਹੈਗੇ ਆ ਅਧਿਕਾਰੀਆਂ ਨੂੰ ਦੇਖਣ ਕਿੱਦਾਂ ਕਰਨੀਆਂ ਪਰ ਆ ਸਿੱਧੀ ਜੀ ਗੱਲ ਮਤਲਬ ਹੁਣੇ ਰਾ ਦਿੰਨਾ ਹੈ ਤੇ ਆਪਾਂ ਨਹੀਂ ਇਹ ਹੋਣ ਦੇਣਾ ਜੋ ਹੁੰਦਾ ਹੋਈ ਜਾਵੇ ਠੀਕ ਹੈ ਠੀਕ ਇਹਦੇ ਨਾਲੋਂ ਨਾ ਹੀ ਬਣੇ ਤਾਂ ਸਾਨੂੰ ਯਕੀਨ ਤਾਂ ਹੈਗਾ ਨਾ ਬਣੇ ਮਹਿਰ ਯਾਰ ਅਸੀਂ ਕਹਿਤਾ ਨਹੀਂ ਨਹੀਂ ਤਾਂ ਨਹੀਂ ਬਣਦੇ ਨਹੀਂ ਤੁਸੀਂ ਬਣਾਉਣੀ ਤਾਂ ਬਣਾ ਲਓ ਗੱਲਾਂ ਦੋਆ ਹੈ ਨਹੀਂ ਤੂੰ ਜਿਹੜੀ ਕਾਰਵਾਈ ਕਰਨੀ ਕਰਦੇ ਹੋ ਸਾਡੇ ਤੇ ਤੋ ਜੀ ਸਾਨੂੰ ਨਹੀਂ ਇਹ ਜਿਆ ਕੋਈ ਨਹੀਂ ਨਾ ਤੇ ਵਿਚੀ ਇਹ ਜੇ ਜਾ ਕੇ ਲੈ ਕੰਮ ਕੰਮ ਕਰਨਾ ਮਸ਼ੀਨ ਬੰਦ ਕਰੋ ਯਾਰ ਕਿੰਨੇ ਆ ਆ ਉਹ ਵਿਚ ਕਰ ਪਹਿਲੇ ਦੱਸ ਦੇਣਾ ਉਹਦੇ ਥੱਲੇ ਢੁਲੀ ਛੜ ਗਈ ਇੱਧਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ੍ਹ ਸੀ ਜਿਹੜੀ ਮਸਤੀ ਵਾਲ ਦੇ ਉੱਪਰ ਸਾਡੇ ਨਹਿਰ ਜਾਂਦੀ ਹੈ ਇੱਕ ਜਿਹੜਾ ਕੀ ਕਿਸਾਨਾਂ ਦੀ ਸੂਤ ਲਈ ਜਾਂ ਹੋਰ ਪਾਣੀ ਲਈ ਬਣਾਈ ਗਈ ਸੀ ਪਰ ਇਹਦੇ ਵਿੱਚ ਪਾਣੀ ਤਾਂ ਕਦੀ ਕਿਸਾਨਾਂ ਨੂੰ ਇੱਧਰ ਲਾਗੇ ਛਾਗੇ ਤੇ ਕੋਈ ਕਿਸਾਨ ਜਿਹੜਾ ਵੀ ਨਾ ਕੋਈ ਪਾਣੀ ਅਜੇ ਤੱਕ ਦੇਖਿਆ ਨਹੀਂ ਕੋਈ ਕਿਸਾਨ ਸਾਰੇ ਇੱਥੇ ਖੜੇ ਆ ਕਿ ਕੋਈ ਪਾਣੀ ਅਜੇ ਤੱਕ ਨਹੀਂ ਲੱਗਿਆ ਤੇ ਇੱਕ ਸੇਮ ਦਾ ਹੀ ਸੀ ਵੀ ਸਭ ਤੋਂ ਵੱਡਾ ਵੀ ਸੇਮ ਜਿਹੜੀ ਵੀ ਰਵੇ ਲਾਗੇ ਛਾਗੇ ਤੇ ਬੋਰਾਾਂ 'ਚ ਪਾਣੀ ਆਉਂਦਾ ਸੀ ਫਸਲਾਂ ਦੇ ਵਿੱਚ ਲੱਗਦੇ ਸੀ ਹਨਾ ਛੋਟੇ ਬੋੜ ਸੀ ਜ਼ਿਮੀਦਾਰ ਛੋਟੇ ਉਹ ਵੀ ਪਾਣੀ ਲਾਉਂਦੇ ਔਰ ਹੁਣ ਜਿਹੜਾ ਦੇਖ ਸਕਦੇ ਆ ਪੱਕੀ ਕਰਕੇ ਪਤਾ ਨਹੀਂ ਕਿੱਥੋਂ ਪਾਣੀ ਲਿਆ ਰਿਹਾ ਕਿੱਦਨੋਂ ਲਿਆ ਰਿਹਾ ਦੇਖੋ ਤਰਪਾਲ ਪਾਉਣ ਦੀਆਂ ਜਿਹੜੀਆਂ ਸਾਸ਼ਾ ਇੱਥੇ ਸਾਡੇ ਲਾਗੇ ਕਾਫੀ ਦਿਨਾਂ ਤੋਂ ਅਸੀਂ ਇਹ ਸਾਡਾ ਮੁੱਦਾ ਚੱਲ ਰਿਹਾ ਤਰਪਾਲ ਨਹਿਰ ਦੇ ਉੱਪਰ ਪਾਇਆ ਜਾ ਰਿਹਾ ਕੰਕਰੀਟ ਪਹਿਲਾਂ ਪਾਈ ਜਾ ਰਹੀ ਫਿਰ ਉੱਪਰ ਤਰਪਾਲ ਫਿਰ ਉੱਪਰ ਇੱਕ ਆ ਜਿਹੜਾ ਕਪੜਾ ਪਾ ਕੇ ਫਿਰ ਉੱਪਰ ਕੰਕਰੀਟ ਹੋਣਾ ਤੋਂ ਵਤ ਹੋਣਾ ਮੋਟਾ ਪਾਣੀ ਦੀ ਜਿਹੜੀ ਇੱਕ ਬੂੰਦ ਵੀ ਤੇ ਉਹ ਜਿਹੜਾ ਅੱਜ ਸਾਰੇ ਕਿਸਾਨ ਜਿਹੜੇ ਪਡੋਰੀ ਦੇ ਮਸਤੀ ਵਾਲ ਦੇ ਰਲ ਕੇ ਕਿਸਾਨ ਮੋਤਵਾਰ ਸੇਖਾਂ ਦੇ ਸਰਪੰਚ ਪੰਚ ਜਿਹੜੇ ਤੇ ਜਥੇਬੰਦੀ ਬਾਬਾ ਦੀਪ ਸਿੰਘ ਸੇਵਾਦਾਰ ਹੋਰ ਕਿਸਾਨ ਜਥੇਬੰਦੀਆਂ ਰਲ ਕੇ ਜਿਹੜਾ ਅੱਜ ਕੰਮ ਬੰਦ ਕਰਵਾ ਦਿੱਤਾ ਗਿਆ ਜਿੰਨਾ ਚਿਰ ਹੋਂ ਠੇਕੇਦਾਰ ਦੱਸੂਗਾ ਵੀ ਕੱਚੀ ਰਖਾਈ ਜਾਊਗੀ ਨਹਿਰ ਉਹਨੂੰ ਕੰਮ ਜਿਹੜਾ ਚਾਲੂ ਕਰਨ ਦਵਾਵਾਂਗੇ ਨਹੀਂ ਤਾਂ ਨਹਿਰ ਦਾ ਕੰਮ ਬਿਲਕੁਲ ਬੰਦ ਕਰਵਾ ਦਿੱਤਾ ਗਿਆ ਲੱਗੇ ਲੱਗੇ ਫਤਿਹ ਦੇਖੋ ਜੀ ਇਹ ਨਹਿਰ ਸਾਡੇ ਲਈ ਸਾਡੇ ਏਰੀਆ ਲਈ ਤੇ ਨਹਿਰ ਰਹਿ ਗਈ ਐ ਨਾ ਸਾਡੇ ਪਿੰਡਾਂ ਨੂੰ ਇਹਦਾ ਕੋਈ ਖਾਲਾ ਨਾ ਕੋਈ ਨਾਲਾ ਆ ਨਾ ਇਹ ਪਿੰਡਾਂ ਨੂੰ ਪਾਣੀ ਕਿਤੇ ਜਾਂਦਾ ਹੈ ਇਹਦਾ ਇਹਦੇ ਸਿਰਫ ਸਾਡੇ ਦੇਖਣ ਨੂੰ ਇੱਧਰ ਰਹਿ ਗਈ ਆ ਅੱਗੇ ਦਾ ਸੇਮ ਦਾ ਸਾਨੂੰ ਸਿਗਾ ਸਾਡੇ ਪਿੰਡਾਂ ਨੂੰ ਆਸਰਾ ਇਹਦਾ ਸੇਮ ਦਾ ਸੇਮ ਵੀ ਨਹਿਰ ਕਰਕੇ ਸਾਡੇ ਪਿੰਡਾਂ ਚ ਸੇਮ ਉੱਪਰ ਸੀਗੀ ਹੁਣ ਜਦੋਂ ਇਹ ਪੱਕੀ ਹੋ ਗਈ ਤਰਪਾਲ ਤੁਹਾਨੂੰ ਅੱਗੇ ਜਾ ਕੇ ਦਿਖਾ ਲ ਦੰਨੇ ਆ 6 ਐ ਇਹ ਦੇ ਤੁਹਾਨੂੰ ਅੱਗੇ ਖਾਲੇ ਵੀ ਦਿਖਾ ਲਦਨੇ ਇੱਕ 20 ਪਿੰਡ ਦੇ ਨੂੰ ਖਾਲਾ ਹੈ ਨਹੀਂਗਾ ਇਹ ਨਹਿਰ ਦਾ ਯਾਨੀ ਕਿ ਇਹ ਨਹਿਰ ਸਿੱਧੀ ਆਪਣੇ ਗਾਂ ਗੜਸ਼ੰਕਰ ਤੱਕ ਇਸੇ ਗੱਪਾਣੀ ਗਾਂ ਲੈ ਕੇ ਜਾ ਰਹਾ ਜਿਹੜੇ ਪਿਛਲੇ ਪਿੰਡ ਆ ਉਹਨਾਂ ਦੇ ਪਾਣੀ ਦਾ ਲਾਉਣ ਵਾਇਜੀ ਜੀ ਦਾ ਖਾਲਸਾ ਵਾਇਜੀ ਜੀ ਦੀ ਦੇਖੋ ਸਾਰਾ ਵਾਂਗੂ ਆਣਾ ਹੀ ਆਇਆ ਇਹ ਤੁਹਾਡੀ ਗਲਤ ਨਹੀਂਗਾ ਇਹਦਾ ਪਿੱਛੋਂ ਜਿਹੜਾ ਸਾਨੂੰ ਭੱਲੇ ਹਾਂਜੀ ਹਾਂਜੀ ਚੱਲ ਗਿਆ ਸਾਈਡ ਦਾ ਪੰਨੋ ਨਾਲ ਜਾਨ ਪਾਣੀ ਆ ਰਿਹਾ ਹੈ ਤੇ ਉਹਨਾਂ ਕੋਲ ਹੈਗਾ ਇੱਥੇ ਟੈਕਨੀਕਲ ਆਦਮੀ ਦੇ ਵਿੱਚ ਆ ਰਹੀ ਲੰਗਦਾ ਹੋਵੇ ਲੱਗੇ ਖੇਤਾਂ ਦਾ ਤੁਸੀਂ ਹਾਲ ਦੇਖ ਲਓ ਹੈਗਾ ਕਿਤੇ ਰੀਣ ਵੀ ਹਰਿਆਈ ਜਾਂ ਕਿਤੇ ਪਾਣੀ ਇਹਨਾਂ ਨੂੰ ਲੱਗਦਾ ਦੇਖ ਲਓ ਸਿਰਫ ਦੇਖਣ ਇਹ ਕਹੀਏ ਨਾ ਕਿ ਨਹਿਰ ਸਾਡੇ ਇਰੀਏ ਦੇ ਦੇਖਣ ਨੂੰ ਆ ਉਹ ਜੋ ਵੀ ਹੋ ਗਿਆ ਆਪਾਂ ਨੇ ਕਹਿੰਨੇ ਪਿੱਛੇ ਕਹਿੰਨੇ ਰੋਕਿਆ ਨਹੀਂ ਜਾਂ ਅਸੀਂ ਰੋਕਣ ਜਾਣਾ ਸਾਡੀ ਪ੍ਰੋਬਲਮ ਆ ਆਪਾਂ ਤਾਂ ਇਹ 5-7 ਪਿੰਡ ਜਿਹੜੇ ਦਾ 5-7 ਤਾਂ ਇੱਥੇ ਹੀ ਲੱਗਦੇ ਨਾ ਤੇ ਬਾਕੀ ਤਾਂ ਅਸੀਂ ਤਾਂ ਪਿੱਛੇ ਆਉਂਦੇ ਆ ਪਰ ਆਪਾਂ ਤਾਂ ਨਹੀਂ ਇੱਥੋਂ ਹੁਣ ਦੇਣਾ ਉਹ ਆ ਜਾਣ ਚਲੋ ਉਹਨਾਂ ਨਾਲ ਤੁਹਾਡੀ ਥੋੜੀ ਗੱਲ ਕਰਵਾ ਦਿਓ ਸਾਡੀ ਜੋ ਵੀ ਹੈਗੀ ਅਸੀਂ ਤਾਂ ਜ਼ਿਆਦਾ ਕੰਮ ਵਿੱਚੋਂ ਬੰਨ ਹੀ ਰਹੂਗਾ ਪਤਾ ਹੀ ਚੱਕਾ ਕਰੂਗਾ ਜੀ ਜਾਗ ਕਰਾ ਦੇਣਾ ਸਾਡੇ ਕਿਸਾਨ ਨੂੰ ਕੋਈ ਪ੍ਰੋਬਲਮ ਨਹੀਂ ਜੋ ਵੀ ਹੈਗਾ ਆਪਾਂ ਤਾਂ ਪਿੱਛੋਂ ਚੱਲ ਪਈਆ ਤੁਸੀਂ ਗਾਂਹ ਰਹਿਣ ਦੀ ਕੋਈ ਨਾ ਹੋ ਬੋਲਿਆ ਹੋਗਾ ਪਰ ਆਪਾਂ ਤਾਂ ਨਹੀਂ ਵੀ ਸਾਈਡ ਪਈ ਜਾਂਦੀ ਹੈ ਹੂੰ ਬੈੱਡ ਫੁੱਟ ਤੇ ਉਹ ਸਾਰੇ ਸਾਡੇ ਲੱਗਦੇ ਖਤਮ ਹੋ ਜੂ ਪਾਣੀ ਸਾਰੇ ਖਤਮ ਹੋ ਗਈ ਗੱਲ ਤੋਂ ਨਹਿਰ ਬੰਨੀ ਹੈ ਨਾ ਨਹਿਰ ਸੁੱਕੀ ਆ ਹੁਣ ਪਾਣੀ ਹੈ ਨਹੀਂਗਾ ਚਲੋ ਸਾਡੇ ਨਾਲ ਗੱਡੀ 'ਚ ਬੈਠੋ ਕਿ ਇਸ ਕਰਕੇ ਇੱਥੇ ਬੰਦਿਆਂ ਦਾ ਬਹੁਤ ਆਬਜੈਕਸ਼ਨ ਆ ਕੇ ਕੰਢੀ ਏਰੀਆ ਨਾਲ ਸਾਡੇ ਤਾਂ ਏਰੀਆ ਨੂੰ ਬਿਲਕੁਲ ਇਹਦਾ ਨੁਕਸਾਨ ਆ ਕੋਈ ਵੀ ਅਪਰਾ ਕਰ ਲੈਣੇ ਬਲਾਸੀ ਕੋਣ ਜੀ ਜੀ ਜਰੂਰ ਕਰੋ ਜੀ ਸਾਡਾ ਮਸਲਾ ਇਹ ਕੰਮ ਨਹੀਂ ਚੱਲਣ ਦੇਣਾ ਮਸਲਾ ਨਹੀਂ ਹੱਲ ਹੁੰਦਾ ਇਹ ਠੇਕੇਦਾਰ ਸਾਹਿਬ ਸਾਡੇ ਕੋ ਕੋੜੀਆਂ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਅਸੀਂ ਆਪਣੀ ਆਪਣੀ ਇਹ ਸੰਕਾਨ ਵੀ ਤੁਹਾਡਾ ਆ ਪਰ ਸਾਡਾ ਵੀ ਸੋਚੋ ਸਾਡਾ ਨੁਕਸਾਨ ਦਾ ਸਾਡਾ ਜਾ ਰਿਹਾ ਜੀ ਵੀਰ ਉਹ ਤੁਹਾਨੂੰ ਦਿਖਾਉਂਦੇ ਆ ਆ ਜਿਹੜਾ ਤਰਪਾਲ ਆ ਜਿਹੜਾ ਆ ਤਰਪਾਲ ਪਹਿਲਾਂ ਕੰਕਰੀਟ ਦੀ ਆ ਉਸ ਤੋਂ ਬਾਅਦ ਤਰਪਾਲ ਤਰਪਾਲ ਤੋਂ ਬਾਅਦ ਕੰਬਲ ਕੰਬਲ ਤੋਂ ਬਾਅਦ ਫਿਰ ਤਰਪਾਲ ਦੇ ਉੱਤੇ ਬਜਰੀ ਪੈਣੀ ਆ 4mm ਉਹਦੇ ਉੱਤੇ ਕੰਬਲ ਕੰਬਲ ਦੇ ਉੱਤੇ ਫਿਰ ਕੰਕਰੀਟ ਇਹ ਕੰਕਰੀਟ ਇਹ ਦੱਸੋ ਪਾਣੀ ਦਾ ਇੱਕ ਬੂੰਦ ਵੀ ਥੱਲੇ ਜਾਊਗੀ ਤੇ ਸਾਰਾ ਏਰੀਆ ਸਾਡਾ ਸੀਮ ਦੇ ਸਿਰ ਤੇ ਆ ਇਹ ਸويم ਕਿਹੜਾ ਅਸੀਂ ਕਵਾਂਗੇ ਵੀ ਇਹਦੇ ਥੱਲੇ ਦੀ ਪਾਣੀ ਦੇ ਥੱਲੇ ਪਾਣੀ ਡੱਡਾ ਵੀ ਆ ਨਹਿਰ ਦੇ ਥੱਲੇ ਕੋਈ ਡੱਡਾ ਵੀ ਆ ਪਾਣੀ ਪੀ ਸਕਦਾ ਇਦਾਂ ਦਾ ਹਾਲਾਤ ਕਿ ਸਾਡੇ ਬੰਡ ਜਿੰਨਾ ਮਾਲ ਨਹੀਂ ਘੋਰਿਆ ਉਹ ਉਹ ਫਵਾ ਕੇ ਤੇ ਪ੍ਰਸ਼ਾਸਨ ਨੂੰ ਬੇਤੀ ਇਹਦੇ ਵਿੱਚ ਕੀਤੀ ਜਾਵੇ ਨਾ ਤਾਂ ਤੇ ਸੰਘਰਸ਼ ਜਿਹੜਾ ਆ ਤੇ ਬਾਕੀ ਹੁਣ ਜਿਹੜੇ ਸਾਡੇ ਪਿੰਡਾਂ ਦੇ ਸੱਜਣਾ ਪਿੰਡੋਰੀ ਦੇ ਸਰਪੰਚ ਸਾਹਿਬ ਸਾਡੇ ਆ ਹੋਰ ਮਸਤੀ ਵਾਲੇ ਤੋਂ ਗੱਜਣ ਸਰਪੰਚ ਸ਼ੇਖਾਂ ਤੋਂ ਬਾਕੀ ਸਾਰੇ ਜਿਹਦੇ ਪਿੰਵਾਂ ਸੱਜਣ ਜਿਹੜੇ ਪਹੁੰਚੇ ਆ ਜਿਨ੍ਹਾਂ ਦੀ ਜ਼ਮੀਨ ਜਾਗਦੀ ਹੈ ਜਿਨ੍ਹਾਂ ਨੂੰ ਆਪਣੇ ਗਾਂ ਆਉਣ ਵਾਲੀਆਂ ਨਸਲਾਂ ਦਾ ਫਿਕਰ ਆ ਸਾਡੇ ਗਾਂ ਆਉਣ ਵਾਲੇ ਹਾਲਾਤ ਕਿੱਦਾਂ ਦੇ ਹੋਣੇ ਤੇ ਇਸ ਕਰਕੇ ਘਰਾਂ ਚ ਬੈਠੇ ਆ ਜਾਣੀ ਦੇ ਕੇ ਆਏ ਹੋ ਦੇ ਕੇ ਆਏ ਕੀ ਤੁਸੀਂ ਦੇ ਕੇ ਆਇਆ ਜੀ ਸਾਡੇ ਨਾਲ ਕਾਹ ਘਾਟ ਉੱਥੇ ਘਾਟ ਰੱਖਣਾ ਚਾਹੀਦਾ ਸੀਗਾ ਤੇ ਨਾਲ ਹੀ ਉੱਥੇ ਪੌਦੇ ਫਿਰ ਮੈਂ ਉਹਨਾਂ ਨੂੰ ਐਸੇ ਬਰਬਲੀ ਮੈਂ ਕਹਿ ਕੇ ਸਾਹਿਬ ਨੂੰ ਕਿ ਜਿਹੜੀ ਆ ਸਾਡੇ ਥੱਲੇ ਦਾ ਥੱਲੇ ਬੇਸਮੈਂਟ ਹੈ ਨਾ ਇਹ ਕੱਚੀ ਰੱਖੀ ਜਾਵੇ ਤਾਂ ਕਿ ਸਾਡੇ ਕੰਢੀ ਏਰੀਆ ਨੂੰ ਜਿਹੜਾ ਪ੍ਰੋਬਲਮ ਆਉਣ ਵਾਲੀ ਪ੍ਰੋਬਲਮ ਨਾ ਹੋਵੇ ਤੇ ਸੇਮ ਦਰਸਲ ਜਦ ਤੱਕ ਤਾਂ ਇਹ ਕੱਚੀ ਸੀ ਜਦ ਤੱਕ ਸਾਡੇ ਪਿੰਡਾਂ 'ਚ ਸੇਮ ਤਕਰੀਬਨ ਠੀਕ ਸੀ ਹੁਣ ਇੱਕ ਸਾਲ ਤੋਂ ਇਹ ਬੰਦ ਹੋਆ ਤੇ ਸਾਡੇ ਹੁਣ ਸੇਮ ਦਾ ਬਹੁਤ ਥੱਲੇ ਚਲ ਗਈ ਹੈ ਜੇ ਜਦ ਜਦ ਪੱਕੀ ਜਾਦਾ ਤੁਸੀਂ ਇਸ ਕਰਕੇ ਸਾਡੀ ਸਰਕਾਰ ਅੱਗੇ ਬੇਨਤੀ ਆ ਕਿ ਛੱਲਿਓ ਇਹ ਪੱਕੀ ਨਹੀਂ ਕੀਤੀ ਜਾਵੇ ਤਾਂ ਕਿ ਸਾਡੇ ਕੰਢੀ ਏਰੀਆ ਨੂੰ ਇਹ ਨੁਕਸਾਨ ਨਾ ਹੋਵੇ ਜੋ ਦੱਸ ਦਿੱਤਾ ਵੀ ਅਸੀਂ ਨਹੀਂ ਚਾਹੁੰਦੇ ਚਲੋ ਜਿਹੜਾ ਤਰਪਾਲ ਆ ਉਹ ਤਾਂ ਬਿਲਕੁਲ ਹੀ ਪੱਕੀ ਕੀਤੀ ਜਾਵੇ ਤਾਂ ਸਲਾਬ ਜਾਊਗੀ ਪਰ ਜਿਹੜਾ ਤਰਪਾਲ ਪਾਉਣ ਬੂੰਦ ਥੱਲੇ ਨਹੀਂ ਜਾਣੀ ਇਸ ਕਰਕੇ ਅਸੀਂ ਹਜੇ ਤੱਕ ਤਾਂ ਚਲੋ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਾਂ ਇਹ ਕਹਿੰਨੇ ਪ੍ਰਸ਼ਾਸਨ ਨੂੰ ਜਿਹੜੇ ਅਧਿਕਾਰੀ ਐ ਚੀਜ਼ ਤੇ ਲੱਗੇ ਹੋਏ ਆ ਕਾਲ ਸਰਕਾਰ ਵੱਲੋਂ ਵੀ ਨਵੀਂ ਕੀ ਨੋਟੀਫਿਕੇਸ਼ਨ ਦੇ ਵੀ ਆਇਆ ਕਿ ਨਹਿਰਾ ਕੱਚੀਆਂ ਜਿੰਨੀਆਂ ਵੀ ਥੱਲੇੋਂ ਬੈੱਡ ਉਹਨਾਂ ਦੇ ਕੱਚੇ ਰੱਖੇ ਜਾਣ ਸਰਕਾਰ ਵੱਲੋਂ ਵੀ ਅੱਜ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਆ ਉਹ ਕੰਮ ਕਰਨਾ ਹੀ ਆਪਣਾ ਹੁਣ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੇ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਠੇਕੇਦਾਰਾਂ ਦਾ ਇਹਨਾਂ ਦਾ ਵੀ ਨੁਕਸਾਨ ਹੋਵੇ ਪ੍ਰਸ਼ਾਸਨ ਨੂੰ ਬੇਨਤੀ ਹੈ ਜਲਦ ਸਾਡੀ ਆਵਾਜ਼ ਸੁਣ ਕੇ ਸਾਨੂੰ ਲਿਖਤੀ ਰੂਪ ਚ ਅਸੀਂ ਇਹ ਨਹੀਂ ਚਾਹੁੰਦੇ ਵੀ ਇਦਾਂ ਕਹਿ ਦਿੱਤਾ ਜੀ ਕੱਚੀ ਰੱਖਾਂਗੇ ਅ ਤਾਨੂੰ ਜਿੰਨਾ ਚਿਰ ਦੇ ਜਾਣ ਆ ਤੁਸੀਂ ਗੱਲ ਕੀਤੀ ਪਿੱਛੋਂ ਜਦੋਂ ਤੇ ਦੇ ਵਿੱਚੋਂ ਵੀ ਨਹੀਂ ਬੋਲਿਆ ਨੇ ਨਹੀਂ ਚੱਕੀ ਗੱਲ ਇਹ ਕਰਦੇ ਜਦੋਂ ਅਸੀਂ ਤਾਂ ਬਾਕੀ ਗਾਂਹ ਜਿਹੜੀ ਆਉਣ ਵਾਲੀ ਜਿੱਤੇ ਜਿੱਦਾਂ ਜਿੱਦਾਂ ਪਿੰਡ ਦੇਖਦੇ ਆਵਾਜ਼ ਚੱਕ ਸਕਦਾ ਜਰੂਰ ਇਸ ਚੀਜ਼ 'ਤੇ ਗੌਰ ਕਰੋ ਬਾਅਦ ਚ ਆਉਣ ਵਾਲੀਆਂ ਟਾਈਮ ਨੂੰ ਤੁਸੀਂ ਬਤ ਨਾਲੋਂ ਪਹਿਲਾਂ ਚੀਜ਼ਾਂ ਦੇਖੀਆਂ ਜਾ ਤੇ ਇਹ ਗੱਲਬਾਤ ਚੱਲ ਰਹੀ ਸੀ ਵੀ ਡਿਜ਼ਾਈਨ ਪਹਿਲਾਂ ਹੋ ਚੁੱਕਾ ਆ ਡਿਜ਼ਾਈਨ ਤਾਂ ਚਲੋ ਜੇ ਡਿਜ਼ਾਈਨ ਹੋ ਚੁੱਕਾ ਪਰ ਅਸੀਂ ਤਰਪਾਲ ਵਾਲੀ ਗੱਲ ਤਾਂ ਬਿਲਕੁਲ ਵੀ ਮੰਨਣ ਨੂੰ ਤਿਆਰ ਦੇ ਹੈਗੇ ਆ ਅਧਿਕਾਰੀ ਉਹ ਦੇਖਣ ਕਿੱਦਾਂ ਕਰਨੀ ਪਰ ਸਾਨੂੰ ਤਰਪਾਲ ਮਨਜ਼ੂਰ ਨਹੀਂ ਹੈਗਾ ਅਸੀਂ ਨਹੀਂ ਪਾਣ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਓ ਕਹ ਕੱਢ ਲੈ ਮਸ਼ੀਨ ਕੀ ਗੱਲ ਹੈ ਤੁਹੀਂ ਵੇ ਗੱਲ ਮੈਂ ਪਰਸੋਂ ਸ਼ਾਮ ਤੱਕ ਕੋ ਗੱਲਬਾਤ ਹੋਊਗੀ ਅਧਿਕਾਰੀਆਂ ਨਾਲ ਤੇ ਠੀਕ ਹੈ ਨਹੀਂ ਤਾਂ ਫਿਰ ਉਸ ਤੋਂ ਆਂ ਕੇ ਗਏ ਦੋ ਕੋਈ ਲੈ ਮੇਰੇ ਕੋਲ ਬੰਦ ਕਰਾਂਗੇ ਪਰਸੋਂ ਸ਼ਾਮ ਨੂੰ ਠੀਕ ਹੈ ਸਹਿਮਤੀ ਹੋ ਠੀਕ ਹੈ ਨਹੀਂ ਤਾਂ ਪੱਕੇ ਤੌਰ ਤੇ ਬੰਦ ਕਰਾਂਗੇ ਕੰਮ ਇਹ ਬੜੇ ਨਾਲ ਪਹਿਲਾਂ ਕਹਿ ਕੇ ਹੋਣੀ ਇਹਨਾਂ ਨੂੰ ਜਾ ਕੇ ਆਇਆ ਤੇ ਹੁਣ ਤੁਹਾਨੂੰ ਦੂਜੀ ਤਰ੍ਹਾਂ ਕ ਸਾਡੇ ਵੱਲ ਨਹੀਂ ਆਈ ਜੀ ਜੀ ਸਾਡਾ ਬਲੇਸੀ ਦਾ ਕੰਮ ਹੈ ਬਾਜੀ ਦਾ ਬੰਦੇ ਦਾ ਮੋਰ ਪਾਉਂ ਜੇ ਉਹਨੂੰ ਅਸੀਂ ਫੇਰ ਕਵਾਂਗੇ ਇਹਦੇ ਨਾਲ ਸਿੰਚਾਈ ਦਾ ਮਸਲਾ ਖੇਤਾਂ ਨੂੰ ਪਾਣੀ ਦੇ ਦਾ ਮਸਲਾ ਉਹ ਮਸਲਾ ਨਹੀਂ ਖੜਾ ਸਾਡੇ ਦੇ ਤੇ ਇੱਕ ਕਿੱਲੇ ਨੂੰ ਵੀ ਅੱਗ ਵੀ ਕੋਈ ਨਹੀਂ ਹੁਣ ਇਹ ਸਰਕਾਰੀ ਬੋਰਾ ਉਹਦਾ ਜਦੋਂ ਨਹਿਰ ਚ ਪਾਣੀ ਸੀ ਸਰਕਾਰੀ ਬੋਰ ਦਾ ਪੂਰਾ ਪਾਣੀ ਸੀ ਹੁਣ ਸਰਕਾਰੀ ਬੋਰ ਹੀ ਦੇਖੋ ਕਿੰਨਾ ਡੂੰਗਾ ਉਹ ਸੁੱਕਣ ਲੱਪਿਆ ਅੱਧਾ ਰਹਿ ਗਿਆ ਅੱਧਾ ਰਹਿ ਗਿਆ ਪਾਣੀ ਹੁਣ ਥੋੜਾ ਜਿਹਾ ਨਾ ਨਹਿਰ ਪੱਕੀ ਕਰਦੀ ਸਰਕਾਰੀ ਪੁਰ ਗਿਆ ਤੇ ਆ ਕੁਸੀਂ ਇਹ ਗੱਲ ਆਪਣੇ ਤੋਂ ਸੀਨੀਅਰ ਜਿੱਤੇ ਵੀ ਪਚੋਣੀਆਂ ਬਚਾ ਲਓ ਹਾਂ ਸਿੱਧੀ ਗੱਲ ਆ ਅਸੀਂ ਇਹ ਦਿਮਾਗ ਕੱਚਾ ਤੁਸੀਂ ਟਾਲਾ ਲਓ ਉਹ ਪਾਣੀ ਜਾਵੇ ਸਾਡੇ ਵੀ ਜਿਹੜਾ ਆ ਇੱਥੇ ਮਸਲਾ ਹੱਲ ਹੋਵੇ ਸਾਰਿਆਂ ਦਾ ਮਸਲਾ ਹੱਲ ਹੋਵੇ ਪੂਰੇ ਪੰਜਾਬ ਦਾ ਮਸਲਾ ਲੋਵੇ ਇਹ ਨਹੀਂ ਕਿ ਪਾਣੀ ਇੰਦਰੋਂ ਚਾਕੇ ਸਭ ਦਾ ਮਸਲਾ ਹੱਲ ਹੋਣਾ ਜਿਹੜਾ ਤੁਹਾਡਾ ਹੱਲ ਨਹੀਂ ਤੁਹਾਡੇ ਨਾਲ ਨਹੀਂ ਮਸਲਾ ਉਹਨਾਂ ਕਿੱਦਾਂ ਨਹੀਂ ਪਾਣੀ ਅੱਗੇ ਨਹੀਂ ਜਾਣਾ ਪਾਣੀ ਅੱਗੇ ਨਹੀਂ ਜਾਣਾ ਨਹੀਂ ਤੁਸੀਂ ਸੱਤ ਜਿਹੜੇ ਸੱਤ ਨੂੰ ਬਲਾਈਟਨਾ ਦੀ ਦਿੱਤੀ ਆ ਹਾਂ ਉਹ ਕਿਤਾ ਇੱਦੇ ਰਹਿਣਾਂਗੇ ਨਹੀਂ ਉਹਨਾਂ ਦੀ ਵੀ ਰਿਪੇਅਰ ਕਰਾਂਗੇ ਜਿੱਥੇ ਉੱਚੇ ਕਰਣੀ ਜਾਂ ਕੀ ਕਰੀ ਨਹੀਂ ਉੱਚੇ ਤਾਂ ਨਹੀਂ ਕਰਦੇ ਉਹਨੇ ਕਿਹਾ ਯਾਰ ਪਾਣੀ ਦੀ ਆ ਵੀ ਤਰਪਾਲ ਪਾਉਣਾ ਸੈਵਨ ਦਾ ਉਦਾਂ ਹੀ ਆ ਸੈਵਨ ਦੀ ਵੀ ਕਹਿੰਦੇ ਇਹਨੇ ਬਾਕੀ ਆ ਸੈਵਨ ਦਾ ਛੋਟੇ ਆ ਇਹ ਆ ਬਦਲਣਾ ਹੀ ਆ ਪੱਕੀ ਹੋਣਾ ਨਹੀਂ ਨਹੀਂ ਨਹੀਂ ਕਾਟ ਕੇ ਡਿਜ਼ਾਈਨ ਜਿਹੜਾ ਪਾਣੀ ਸੇਮ ਦਾ ਸੀਗਾ ਪਹਿਲਾਂ ਪਿੱਛੇ ਜਿਆਦਾ ਇਹ ਆ ਜਿਹੜੀ ਪਾਣੀ ਸਿੱਧੇ ਜੇਕਰ ਨਹੀਂ ਇਹ ਉਸਾਈ ਸੰਦੀ ਜਾਣਾ ਰੇਤਲਾ ਏਰੀਆ ਹੈ ਕੰਨ ਦਾ ਆਪਾਂ ਹੁਣ ਦੇਖ ਲਈਏ ਇੱਕ ਵਾਰੀ ਆਪਾਂ ਸਲਾਹ ਕਰ ਲਈਏ ਤੇ ਦੁਬਾਰਾ ਕੈਮਰਾ ਤੇ ਅੰਡੋਰੀ ਬਣੀ ਨਿੱਥ ਨੂੰ ਬੰਦ ਤਹਾਡਾ ਮਸਲਾ ਬੈੱਡ ਦਾ ਜਿਹੜੀ ਸਾਡੀ ਹੁਣ ਮਸਲਾ ਹੱਲ ਹੋਏ ਤੇ ਬਣੂਗਾ। ਨਾ ਹੋਰ ਸਾਡੇ ਤੋਂ ਨਗਦੀ ਲੱਗਾਈ। ਮਰਤੂ ਨੂੰ ਪਾਜੀ ਮਰਤੂ ਨੂੰ ਪਾਜੀ ਆਪਾਂ 12ਵੇਂ ਦਾ ਦਿਨ ਟਾਈਮ ਸਾਰੇ ਸਰਪੰਚ ਇਕੱਠੇ ਹੋਣਗੇ ਲੈਟਰ ਹੈਡ ਤੇ ਜੁਨੇ ਕਰਨਗੇ ਸਾਰੇ ਪਿੰਡ ਲੈ ਕੇ ਦੇਣਗੇ। ਆਪਾਂ ਉਦੋਂ ਤੇ ਕੰਕਰੀਟ ਪੈਂਦੀ ਉਹ ਤਾਂ ਬੈਣ ਉਹ ਨਹੀਂ ਕਾਹ ਤੋਂ ਸੀਕ ਬੰਦੇ ਹੀ ਨਹੀਂ ਭਾਈ ਕੰਮ ਜਦ ਬੰਦ ਆ ਯਾਰ ਅਸੀਂ ਕਹਿੰਦਾ ਨਹੀਂ ਬਣ ਦੇਣੀ ਤਾਂ ਨਹੀਂ ਬਣ ਦੇਣੀ ਤੁਸੀਂ ਬਣਾਉਣੀ ਤਾਂ ਬਣਾ ਲਓ ਗੱਲਾਂ ਦੋਗਾ ਬਸ ਇਹ ਕੋਈ ਹੋਇਆ ਤੁਸੀਂ ਜਿਹੜੀ ਕਾਰਵਾਈ ਕਰਨੀ ਕਰ ਦਿਓ ਸਾਡੇ ਤੇ ਸਾਨੂੰ ਨਹੀਂ ਇਹਨਾਂ ਜੇ ਕੋਈ ਵੀ ਹੈਗਾ ਕਿਸਾਨਾਂ ਦੇ ਬਿਹਤਰ ਉਹ ਯਾਰ ਕਿਸਾਨਾਂ ਲਈ ਅਸੀਂ ਵੀ ਨਾ ਕੋਈ ਵੀ ਕਿਸਾਨਾਂ ਲਈ ਬਣਦੀ ਪਈ ਆ ਉਹ ਤਾਂ ਸਾਰਿਆਂ ਨੂੰ ਪਤਾ ਕਿਹਦੇ ਲਈ ਬਣਦੀ ਪਈ ਆ ਦਵਾ ਹੋਰ ਹੋਰ ਇੱਕ ਪਤਾ ਗੱਲ ਦੇਖੋ ਕੀ ਯਾਰ ਆਪਣੇ ਲਈ ਮੌਤ ਆ ਸਿੱਧੀ ਜੀ ਗੱਲ ਮੈਂ ਤੁਹਾਨੂੰ ਹੋਰੇ ਦੱਸ ਦੇਣਾ ਤੇ ਆਪਾਂ ਨਹੀਂ ਇਹ ਹੋਣ ਦੇਣਾ ਜੋ ਹੁੰਦਾ ਹੋਈ ਜਾਵੇ ਠੀਕ ਹੈ ਇਗਾ ਇਹਦੇ ਨਾਲੋਂ ਨਾ ਹੀ ਬਣੇ ਤਾਂ ਸਾਨੂੰ ਯਕੀਨ ਤਾਂ ਹੈਗਾ ਨਾ ਆਪਣੇ ਨਹਿਰ ਯਾਰ ਨਾ ਆਪਣੇ ਨਹਿਰ ਖਫਾ ਕਰੋ ਨਾ ਮੈਂ ਮੈਂ ਮੰਨਦੇ ਠੀਕ ਆ ਨੇ ਤਾਂ ਚਲੋ ਉੱਥੇ ਬੈਠੇ